एडमिनिस्ट्रेटिव अपील ट्रिब्यूनल ਜਾਂ एएटी অস্ট্রেলিয়ান ਸਰਕਾਰ ਦੇ ਫੈਸਲਿਆਂ ਦੀ ਸਮੀਖਿਆ ਕਰਦੀ ਹੈ ਜੋ ਉਹਨਾਂ ਦੇ ਮੰਤਰੀਆਂ ਅਤੇ ਵਿਭਾਗਾਂ ਅਤੇ ਹੋਰ ਸੰਸਥਾਵਾਂ ਵੱਲੋਂ ਕਾਮਨਵੈਲਥ ਕਾਨੂੰਨ ਤਹਿਤ ਲਏ ਜਾਂਦੇ ਹਨ ਅਸੀਂ ਸਾਰੇ ਫੈਸਲਿਆਂ ਦੀ ਸਮੀਖਿਆ ਨਹੀਂ ਕਰ ਸਕਦੇ ਸਿਰਫ ਉਹਨਾਂ ਦੀ ਹੀ ਜਿੱਥੇ ਕਾਨੂੰਨ ਖਾਸ ਤੌਰ ਤੇ ਕਹਿੰਦਾ ਹੈ ਕਿ ਅਸੀਂ ਕਰ ਸਕਦੇ ਹਾਂ ਜਿਹੜੇ ਫੈਸਲਿਆਂ ਤੇ ਇਹ ਐਟੀ ਜ਼ਿਆਦਾਤਰ ਸਮੀਖਿਆ ਕਰਦੀ ਹੈ ਉਹਨਾਂ ਦਾ ਸਬੰਧ ਆਮ ਤੌਰ ਤੇ ਇਹਨਾਂ ਨਾਲ ਹੁੰਦਾ ਹੈ ਬਾਲ ਸਹਾਰਾ ਪਰਿਵਾਰ ਸਹਾਇਤਾ ਅਤੇ ਸੋਸ਼ਲ ਸਿਕਿਉਰਿਟੀ ਵੀਜ਼ਾ ਐਨ ਡੀ ਆਈ ਐਸ ਟੈਕ ਸਾਬਕਾ ਫੌਜੀਆਂ ਦੀ ਹੱਕਦਾਰੀ ਅਤੇ ਕਾਮਨਵੈਲਥ ਕਾਨੂੰਨਾ ਅਧੀਨ ਕਰਮਚਾਰੀਆਂ ਦੇ ਕੰਮਿਆਂ ਦੇ ਮੁਆਵਜ਼ਿਆਂ ਤੇ ਅਸੀਂ ਮੁੱਢਲਾ ਫੈਸਲਾ ਲੈਣ ਵਾਲੇ ਵਿਅਕਤੀ ਜਾਂ ਵਿਭਾਗ ਤੋਂ ਬੇਲਾਗ ਹਾਂ ਅਤੇ ਸਾਡਾ ਮਕਸਦ ਹੁੰਦਾ ਹੈ ਆਪਣੀ ਸਮੀਖਿਆ ਪ੍ਰਕਿਰਿਆ ਨੂੰ ਪਹੁੰਚਯੋਗ, ਨਿਆਂਕਾਰੀ, ਨਿਰਪੱਖ, ਘੱਟ ਖਰਚੀਲੀ, ਗੈਰ ਰਸਮੀ ਅਤੇ ਤੇਜ਼ ਬਣਾਉਣਾ ਦਾ ਜਦੋਂ ਅਸੀਂ ਕਿਸੇ ਫੈਸਲੇ ਦੀ ਸਮੀਖਿਆ ਕਰਦੇ ਹਾਂ ਅਸੀਂ ਕਿਸੇ ਫੈਸਲੇ ਦੇ ਤੱਥਾਂ, ਕਾਨੂੰਨ ਅਤੇ ਉਸ ਫੈਸਲੇ ਤੇ ਤਾਜ਼ੀ ਨਜ਼ਰ ਮਾਰਦੇ ਹਾਂ ਅਸੀਂ ਨਵੀਂ ਜਾਣਕਾਰੀ ਵੀ ਵੇਖ ਸਕਦੇ ਹਾਂ ਜਿਹੜੀ ਪਹਿਲੇ ਫੈਸਲਾ ਲੈਣ ਵਾਲੇ ਕੋਲ ਉਪਲਬਧ ਨਹੀਂ ਸੀ ਸਾਡੇ ਕੋਲ ਉਸ ਫੈਸਲੇ ਦੀ ਪ੍ਰਵੋਡਤਾ ਦਾ ਅਧਿਕਾਰ ਹੁੰਦਾ ਹੈ ਜਿਸ ਦਾ ਮਤਲਬ ਹੈ ਕਿ ਉਹ ਬਦਲਿਆ ਨਹੀਂ ਜਾਂ ਫੈਸਲੇ ਨੂੰ ਬਦਲ ਸਕਦੇ ਹਾਂ ਫੈਸਲੇ ਨੂੰ ਇੱਕ ਪਾਸੇ ਰੱਖ ਕੇ ਉਸ ਦੀ ਥਾਂ ਇੱਕ ਨਵਾਂ ਫੈਸਲਾ ਕਰ ਸਕਦੇ ਹਾਂ ਜਾਂ ਪਹਿਲਾ ਫੈਸਲਾ ਕਰਨ ਵਾਲੇ ਨੂੰ ਉਸ ਵੱਲ ਦੁਬਾਰਾ ਗੌਰ ਕਰਨ ਲਈ ਭੇਜ ਸਕਦੇ ਹਾਂ ਤੁਸੀਂ ਸਮੀਖਿਆ ਲਈ ਆਨਲਾਈਨ ਸਾਡੀ ਵੈੱਬਸਾਈਟ ਤੇ ਅਰਜੀ ਦੇ ਸਕਦੇ ਹੋ ਈਮੇਲ ਰਾਹੀਂ ਫੈਕਸ ਜਾਂ ਡਾਕ ਰਾਹੀਂ ਜਾਂ ਕੁਝ ਕਿਸਮ ਦੇ ਮਾਮਲਿਆਂ ਵਿੱਚ ਫੋਨ ਦੁਆਰਾ ਵੀ ਕੋਝ ਪ੍ਰਕਾਰ ਦੀਆਂ ਸਮੀਖਿਆਵਾਂ ਲਈ ਅਰਜੀ ਫੀਸ ਵੀ ਹੁੰਦੀ ਹੈ ਤੁਹਾਡੀ ਅਰਜੀ ਮਿਲਣ ਤੋਂ ਬਾਅਦ ਅਸੀਂ ਫੈਸਲਾ ਕਰਨ ਵਾਲੇ ਵਿਭਾਗ ਨੂੰ ਦੱਸ ਦਿੰਦੇ ਹਾਂ ਕਿ ਤੁਸੀਂ ਸਮੀਖਿਆ ਚਾਹੁੰਦੇ ਹੋ ਫਿਰ ਉਹ ਸਾਨੂੰ ਸਾਰੇ ਸਬੰਧਤ ਦਸਤਾਵੇਜ਼ਾਂ ਦੀਆਂ ਨਕਲਾਂ ਭੇਜ ਦਿੰਦੇ ਹਨ ਉਹ ਤੁਹਾਨੂੰ ਅਤੇ ਹੋਰ ਕਿਸੇ ਤਿਰ ਨੂੰ ਵੀ ਕਾਪੀਆਂ ਭੇਜਣਗੇ ਪਰ ਜ਼ਿਆਦਾਤਰ ਪ੍ਰਵਾਸ ਅਤੇ ਸ਼ਰਨਾਰਥੀ ਕੇਸਾਂ ਨੂੰ ਛੱਡ ਕੇ ਇਨ੍ਹਾਂ ਮਾਮਲਿਆਂ ਵਿੱਚ ਤੁਸੀਂ ਸਾਨੂੰ ਅਰਜੀ ਪਾ ਕੇ ਮੰਗ ਕਰ ਸਕਦੇ ਹੋ ਕਿ ਅਸੀਂ ਤੁਹਾਡੀ ਕੇਸ ਨਾਲ ਸਬੰਧਤ ਦਸਤਾਵੇਜ਼ ਤੁਹਾਨੂੰ ਭੇਜ ਦੇਈਏ ਸਮੀਖਿਆ ਪ੍ਰਕਿਰਿਆ ਦੇ अगले कदम ਸਾਡੇ ਵੱਲੋਂ ਨਜ਼ਰਸਾਨੀ ਅਦੀਨ ਫੈਸਲੇ ਦੇ ਕਿਸਮ ਨਿਰਪਰਸਮੀਖਿਆ ਕਰਦੇ ਹਨ ਕਈ ਮਾਮਲਿਆਂ ਵਿੱਚ ਅਸੀਂ ਤੁਹਾਨੂੰ ਲਿਖ ਕੇ ਤੁਹਾਡੇ ਕੋਲੋਂ ਵਧੇਰੇ ਜਾਣਕਾਰੀ ਦੀ ਮੰਗ ਕਰ ਸਕਦੇ ਹਾਂ ਜਿੱਥੇ ਵੀ ਸੰਭਵ ਹੋਵੇ ਜਿਹੜੀ ਵੀ ਜਾਣਕਾਰੀ ਤੁਸੀਂ ਚਾਹੁੰਦੇ ਹੋ ਕਿ ਕਈ ਵਾਰ ਅਸੀਂ ਤੁਹਾਡੇ ਨਾਲ ਅਤੇ ਕਿਸੇ ਹੋਰ ਪਾਰਟੀ ਨਾਲ ਗੱਲਬਾਤ ਕਰਨ ਲਈ ਕਾਨਫਰੰਸ ਜਾਂ ਦਿਸਾ ਨਿਰਦੇਸ਼ ਸੁਣਵਾਈ ਕਰ ਸਕਦੇ ਹਾਂ ਮਾਮਲੇ ਬਾਰੇ ਜਾਣਨ ਲਈ ਅਤੇ ਕੁਝ ਮਾਮਲਿਆਂ ਵਿੱਚ ਅਸੀਂ ਮਾਮਲੇ ਨੂੰ ਸੁਣਵਾਈ ਲਈ ਸਿੱਧਾ ਸੂਚੀਬੱਧ ਕਰਦੇ ਹਾਂ ਸੁਣਵਾਈ ਦੌਰਾਨ ਤੁਹਾਨੂੰ ਆਪਣਾ ਮਾਮਲਾ ਉਸ AAT ਮੈਂਬਰ ਅੱਗੇ ਪੇਸ਼ ਕਰਨ ਦਾ ਮੌਕਾ ਮਿਲੇਗਾ ਜਿਹੜਾ ਉਹਨਾਂ ਵੱਲੋਂ ਨਿਯੁਕਤ ਕੀਤਾ ਗਿਆ ਹੈ ਕਿਸੇ ਇੱਕ ਸੁਮਿਖਿਆ ਨੂੰ ਪੂਰਾ ਕਰਨ ਲਈ ਲੱਗਣ ਵਾਲਾ ਸਮਾਂ ਹਰ ਮਾਮਲੇ ਵਿੱਚ ਵੱਖਰਾ ਹੁੰਦਾ ਹੈ ਤੁਸੀਂ ਇਸ ਬਾਰੇ ਸਾਨੂੰ ਪੁੱਛ ਸਕਦੇ ਹੋ ਤੁਹਾਨੂੰ ਏ ਏਟੀ ਵਿਖੇ ਕਿਸੇ ਵਕੀਲ ਜਾਂ ਹੋਰ ਪ੍ਰਤੀਨਿਧੀ ਲੋੜ ਨਹੀਂ ਪਰ ਤੁਸੀਂ ਇਸ ਬਾਰੇ ਕਰ ਸਕਦੇ ਹੋ ਜਿਹੋ ਜਿਹੇ ਫੈਸਲੇ ਤਸਮੀਖਿਆ ਕੀਤੀ ਜਾ ਰਹੀ ਹੈ ਉਸ ਤੇ ਇੱਕ ਏਜੰਟ ਟੈਕਸ ਏਜੰਟ ਜਾਂ ਤਜਰਬੇਕਾਰ ਐਡਵੋਕੇਟ ਵੀ ਹੋ ਸਕਦੇ ਹਨ ਤੁਸੀਂ ਕਿਸੇ ਪਰਿਵਾਰਕ ਮੈਂਬਰ ਜਾਂ ਦੋਸਤ ਜਾਂ ਕਿਸੇ ਹੋਰ ਤੋਂ ਵੀ ਪੁੱਛ ਸਕਦੇ ਹੋ ਜਿਵੇਂ ਕਿ ਕਿਸੇ ਅਯੋਗਤਾ ਐਡਵੋਕੇਟ ਨੂੰ ਕਿ ਉਸ ਮੀਖਿਆ ਦੌਰਾਨ ਤੁਹਾਡਾ ਸਮਰਥਨ ਕਰੇ बहुत सारे ਸੈਂਟਰ ਲਿਗ ਅਤੇ ਬਾਲ ਸਹਾਰਾ ਮਾਮਲਿਆਂ ਵਿੱਚ ਤੁਹਾਡੀ ਨੁਮਾਇੰਦਗੀ ਲਈ A80 ਦੀ ਆਗਿਆ ਲੋੜੀਂਦੀ ਹੁੰਦੀ ਹੈ। ਸਮੀਖਿਆ ਦੇ ਮਕਸਦ ਲਈ ਸਾਨੂੰ ਦਿੱਤੀ ਸਾਰੀ ਜਾਣਕਾਰੀ ਆਸਟ੍ਰੇਲੀਆ ਦੇ ਪ੍ਰਾਈਵੇਸੀ ਨਿਯਮਾਂ ਅਤੇ ਕਾਨੂੰਨੀ ਆਵਸ਼ਕਤਾਵਾਂ ਅਨੁਸਾਰ ਸੰਭਾਲੀ ਜਾਂਦੀ ਹੈ। ਅਸੀਂ ਤੁਹਾਨੂੰ ਸੂਚਿਤ ਕਰਾਂਗੇ ਕਿ ਆਮ ਤੌਰ ਤੇ ਅਸੀਂ ਕਿਸ ਕੋਲੋਂ ਜਾਣਕਾਰੀ ਲੈਂਦੇ ਹਾਂ ਅਤੇ ਕਿਸ ਨੂੰ ਅਸੀਂ ਆਮ ਤੌਰ ਤੇ ਦਿੰਦੇ ਕੁਝ ਤਰ੍ਹਾਂ ਦੇ ਮਾਮਲਿਆਂ ਵਿੱਚ ਸੁਣਵਾਈਆਂ ਜਨਤਾ ਦੇ ਰੂਬਰੂ ਹੋ ਸਕਦੀਆਂ ਹਨ ਸੈਂਟਰਲਿਕ ਬਾਸਹਾਰਾ ਅਤਿ ਸ਼ਨਾਰਥੀ ਮਾਮਲਿਆਂ ਦੀਆਂ ਬਹੁਤ ਸੁਣਵਾਈਆਂ ਪ੍ਰਾਈਵੇਟ ਹਨ ਸਾਡੀ ਨੀਤੀ ਵਿੱਚ ਵਰਣਨ ਹੈ ਕਿ ਅਸੀਂ ਜਾਣਕਾਰੀ ਨੂੰ ਕਿਵੇਂ ਸੰਭਾਲਦੇ ਹਾਂ ਅਤੇ ਇਹ ਸਾਡੀ ਵੈੱਬਸਾਈਟ ਤੇ ਉਪਲਬਧ ਹੈ ਏ ਟੀ ਸੰਬੰਧੀ ਹੋਰ ਜਾਣਕਾਰੀ ਤੁਹਾਨੂੰ ਇਸ ਲੜੀ ਦੇ ਹੋਰ ਵੀਡੀਓ ਵੇਖਣ ਨਾਲ ਮਿਲ ਸਕਦੀ ਹੈ ਸਾਡੀ ਵੈੱਬਸਾਈਟ ਤੇ ਜਾ ਕੇ ਜਾਂ ਸਾਨੂੰ 1800 ਨੰਬਰ ਤੇ ਫੋਨ ਕਰਕੇ